ਬੜੀਆਂ ਤਸਬੀਆਂ बड़े नाम ਜੱਪੇ ਨੇ ਮਾਲਕ ਤੂੰ ਨਹੀਂ ਦਿੰਦਾ सारी ਸਾਰੇ ਤੱਕੇ ਨੇ ਮਾਲਕ ਤੂੰ ਨਹੀਂ ਦਿਸਦਾ ਲੋਕੀ ਸਾਰੇ ਤੱਕੇ ਨੇ ਜਦੋਂ ਪੈਂਦੀ ਖਿੱਚ ਗੁਰਦੁਆਰੇ ਜਾਂਦੇ ਆ ਮਾਲਕ ਤੂੰ ਨਹੀਂ ਦਿੰਦਾ ਤੇ ਉੰਜੇ